मैं ਤੁਹਾਡਾ ਆਪਣਾ ਭਗਵੰਤ ਮਾਨ ਵਿਦਿਆ ਵਿਚਾਰੀ ਤਪਰ ਉਪਕਾਰੀ ਫੈਲੇ ਵਿਦਿਆ ਚਾਨਣ ਹੋਏ ਵਿਦਿਆ ਮਨੁੱਖ ਦਾ ਤੀਜਾ ਨਿਤਰਾ ਹੈ बहुत ਅਸੀਂ ਬਹੁਤ ਵਾਰ ਲਿਖਿਆ ਹੋਇਆ ਪੜਿਆ ਕੰਧਾਂ ਤੇ ਵੀ ਲਿਖਿਆ ਹੋਇਆ ਪੜਿਆ ਕਿਤਾਬਾਂ ਦੇ ਵੀ ਲਿਖਿਆ ਹੋਇਆ ਪੜਿਆ ਨਾਰੇ ਵੀ ਇਸ ਤਰ੍ਹਾਂ ਦੇ ਸੁਣੇ ਨੇ ਪਰ ਜਿਹੜੀ ਪੰਜਾਬ वो आम ਲੋਕਾਂ ਦੀ ਪਹੁੰਚ तो दूर हो चुकी है। वो ਇੰਨੀ ਮਹਿੰਗੀ होगी कि आम लोग ਲੋਕ ने अपने ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣਾ ਚਾਹੁੰਦੇ ਨੇ ਪਰ ਉਹਨਾਂ दी ਜੇਬ ਇਜਾਜ਼ਤ ਨਹੀਂ ਦਿੰਦੀ ਮਜਬੂਰਨ ਉਹਨਾਂ ਨੂੰ ਜਾਂ ਤਾਂ ਬੱਚੇ ਸਕੂਲਾਂ ਚੋਂ ਹਟਾਉਣੇ ਪੈ ਰਹੇ ਨੇ ਕੰਮ ਤੇ ਲਾਉਣੇ ਪੈ ਰਹੇ ਨੇ ਜਾਂ ਫਿਰ ਉਹ ਐਜੂਕੇਸ਼ਨ ਜਿਹੜੀ ਅੱਗੇ ਕਿਤੇ ਜਾ एजुकेशन ਨਾਲ रिलेटेड ਸਿੱਖਿਆ ਨਾਲ दो ਦੋ फैसले जो पंजाब सरकार ने ਨੇ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹਣਾ ਪ੍ਰਾਈਵੇਟ ਸਕੂਲ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਰੰਤ ਪ੍ਰਭਾਵ ਤੇ ਅੱਜ ਤੋਂ ਆਦੇਸ਼ ਚਲੇ ਜਾਣਗੇ ਕਿ ਉਹ फीस ਦੀ ਜਿਹੜੀ ਪਾਲਿਸੀ है, ਵਧਾਉਣ ਦੀ ਪਾਲਿਸੀ ਹੈ ਉਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰੀ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ ਡਿਟੇਲ ਦੇਵਾਂਗੇ ਸੋ ਪਹਿਲਾ ਫੈਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਇਸ ਸਮੈਸਟਰ ਦੇ ਵਿੱਚ ਐਡਮਿਸ਼ਨਾਂ ਹੋਣਗੀਆਂ ਜਿਹੜੀਆਂ ਉਹਦੇ ਵਿੱਚ ਉਹ ਸਾਰੀ ਮਾਪਿਆਂ ਨਾਲ ਸਕੂਲਾਂ ਦੇ ਪ੍ਰਿੰਸੀਪਲਜ਼ ਨਾਲ ਜਾਂ ਉਹਨਾਂ ਦੇ ਮਾਲਕਾਂ ਨਾਲ ਬੈਠ ਕੇ ਡਿਸਕਸ ਹੋਊਗੀ ਨੰਬਰ 2 ਤੇ ਕੋਈ ਵੀ ਸਕੂਲ ਪ੍ਰਾਈਵੇਟ ਜਿਹੜਾ ਉਹ ਕਿਸੇ ਖਾਸ ਦੁਕਾਨ ਦਾ ਐਡਰੈਸ ਨਹੀਂ ਦੇਵੇਗਾ ਕਿ ਐਸੇ ਦੁਕਾਨ ਤੋਂ ਕਿਤਾਬਾਂ ਖਰੀਦਣੀਆਂ ਨੇ ਜਾਂ ਵਰਦੀਆਂ ਖਰੀਦਣੀਆਂ ਨੇ ਡਿਪੈਂਡਸ ਕਿ उस ਪਾਪੂਲੇਸ਼ਨ ਕਿੰਨੀ ਹੈ ਉਸ ਹਲਕੇ ਦੀ ਉਸ ਇਲਾਕੇ ਦੀ ਆਬਾਦੀ ਕਿੰਨੀ ਹੈ ਜੇ ਪੰਜ ਦੁਕਾਨਾਂ ਨੇ ਤਾਂ ਪੰਜਾਂ ਦੇ ਡਰੈਸ ਦੇਣੇ ਪੈਣਗੇ 10 ਨੇ 20 ਨੇ 25 ਨੇ 3 ਨੇ ਇਹ ਮਾਪਿਆਂ ਤੇ ਨਿਰਭਰ ਹੈ ਕਿ ਉਹਨਾਂ ਨੂੰ ਜਿੱਥੋਂ ਵੀ ਸਹੀ ਲੱਗਦਾ ਉੱਥੋਂ ਉਹ ਖਰੀਦ ਲੈਣ ਤੇ ਉਸ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੂੰ ये ਵਾਰੇ भी ਪਾਲਿਸੀ ਜਿਹੜੀ है, ਉਹ ਬਾਅਦ ਚ ਆਜੂਗੀ ਪਰ ਆਹ ਜੋ ਦੋ ਆਦੇਸ਼ ਨੇ ਇਹ ਤੁਰੰਤ ਪ੍ਰਭਾਵ ਤੇ ਲਾਗੂ ਹੋਣਗੇ ਮੈਂ ਫੇਰ ਦੱਸ ਦਿੰਨਾ ਪ੍ਰਾਈਵੇਟ ਸਕੂਲ ਜਿੰਨੇ ਵੀ ਨੇ ਪੰਜਾਬ ਚ ਉਹ ਇਸ ਵਾਰ ਇਸ ਸੈਮੈਸਟਰ ਦੇ ਵਿੱਚ ਇੱਕ ਵੀ ਰੁਪਈਆ ਫੀਸ ਨਹੀਂ ਵਧਾ ਸਕਦੇ ਤੇ ਉਹ ਕਿਸੇ ਵੀ ਮਾਪਿਆਂ ਨੂੰ ਇਹ ਮਜਬੂਰ ਨਹੀਂ ਕਰ ਸਕਦੇ ਇਦੇ ਬਾਰੇ ਡਿਟੇਲਡ ਪਾਲਿਸੀ এডਿਕੇਸ਼ਨ ਪਾਲਿਸੀ ਬੜੀ ਜਲਦੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਗੇ ਸੋ ਇਸ ਕਰਕੇ ਵਿਦਿਆ ਮਨੁੱਖ ਦਾ ਤੀਜਾ ਨਿਤਤਰ ਹੈ ਤੇ ਤੀਜੇ ਨਿਤਤਰ ਨੂੰ ਖੋਲਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਹੈ ਤੁਹਾਡੇ ਸਹਿਯੋਗ ਤੇ